ਮੇਰੇ ਵੱਲੋਂ ਪਿਆਰ ਕਰੀ ਸਾਸਰੀ ਦੇ ਘਰ ਤੇ ਆਉਂਦੀ। ਬਾਕੀ ਹੱਥਾਂ ਲੱਗ ਰਿਹਾ ਜਿਵੇਂ ਵਿਆਹ ਆਇਆ ਲੱਗ ਰਿਹਾ ਵੀ ਗੈਰ ਦੇ ਨੋਕੇ ਵਿਆਹ ਚੜ੍ਹੇ ਨੂੰ ਤੇ ਅੱਜ ਵਿਆਹ ਸਾਡਾ ਖਤਮ ਹੋ ਗਿਆ ਸੰਪੂਰਨ ਹੋ ਗਿਆ ਬੜੀਆਂ ਖੁਸ਼ੀਆਂ ਨਾਲ ਹੈ ਨਾ। ਜੀ ਇੱਕ ਸਾਡੀ ਸਸਤਾ ਵੱਲੋਂ ਤੇ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਤੇ ਨਾਲ ਤੇ ਰੋਜ਼ਾ ਕੈਸੀਲ ਕਰਵਾਇਆ ਗਿਆ। ਪਹਿਲੇ ਦਿਨ ਥੀਟਰ ਸੀਗਾ ਤੇ ਬਹੁਤ ਵਧੀਆ ਲੱਗਿਆ ਤੇ ਮੈਂ ਇਹੀ ਚਾਹੂਗੀ ਕਿ ਇਹਦੇ ਦੇ ਪ੍ਰੋਗਰਾਮ ਹੈ ਜਿਹੜੇ ਫਿਚਰ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਇੱਥੋਂ ਇੱਥੋਂ ਸਾਰਿਆਂ ਨੂੰ ਕਿਉਂ ਫਿਲਮਾਂ ਆਪ ਸਾਰੇ ਦੇਖਦੇ ਆ ਤੇ ਵੀ ਦੇਖਦੇ ਆ ਪਰ ਪਤਾ ਕਿਸੇ ਨੂੰ ਨਹੀਂ ਹੈ ਇਹ ਇਹਦਾ ਇਤਿਹਾਸ ਕੀ ਹੈ ਸੋ ਵੱਖ-ਵੱਖ ਆ ਕੇ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਸਾਡੇ ਪੰਜਾਬੀ ਸਿਨੇਮਾ ਦੇ ਇਤਿਹਾਸ ਬਾਰੇ ਦੱਸਿਆ ਸੋ ਇਦਾਂ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਕਿ ਕਿੱਦਾਂ ਸਿਨੇਮਾ ਚੱਲਿਆ ਮੈਂ ਇਹ ਚਾਹੂੰਗੀ ਜੀ ਕਿ ਇਦਾਂ ਦੇ ਜਿਹੜੇ ਪ੍ਰੋਗਰਾਮ ਹੈ ਫਿਊਚਰ ਬਾਰੇ ਚੁੰਗਦੇ ਰਹਿਣਾ ਚਾਹੀਦਾ ਹੈ ਤੇ ਦੇ ਸਮਾਜ ਨੂੰ ਵੀ ਇੱਕ ਬੜੀ ਮਦਦ ਸੋ ਸਾਰੇ ਜਨ ਸਦਨ ਦਾ ਕੰਮ ਰੋਕੋ ਸਿਮਾ ਦੇਖੋ ਚੈੱਕ ਕਰੋ ਫ੍ਰਿੰਜ ਸੜੋ ਆਤਮਾ ਸੇਵਾ ਕਰੋ ਦੇ ਤੇ ਕੀ ਕਾਗੇ ਜੀ ਉਹ ਸਾਡੇ ਮਤਲਬ ਪੰਜਾਬੀ ਬਹੁਤ ਪੰਜਾਬੀਤ ਨੂੰ ਕਿ ਬਹੁਤ ਸੁਣੋ ਸੁਨੇਹਾ ਦਿੱਤੇ ਗਏ ਆ ਉਹਨਾਂ ਨੇ ਐਜੂਕੇਸ਼ਨ ਬਾਰੇ ਬੋਲਿਆ ਕਿ ਜਿਹੜਾ ਐਜੂਕੇਸ਼ਨ ਬਹੁਤ ਅੱਗੇ ਤੱਕ ਲੈ ਕੇ ਜਾਣਗੇ ਜੋ ਜੋ ਪ੍ਰੋਬਲਮਸ ਹੌਤਾਂ ਇਹਨਸੇ ਚਾਹੀਆ ਉਹ ਉਹਨਾਂ ਨੂੰ ਮਰੇ ਕਰਨ ਦੀ ਪੂਰਾ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰਕੇ ਅਤੇ ਪੰਜਾਬੀ ਸਿਰਮਾ ਦੇ ਵਿੱਚ ਸਾਡਾ ਸਾਡੀ ਜਿਹੜੀ ਇੰਡਸਟਰੀ ਹੈ ਪਹਿਲੀ ਬਹੁਤ ਗਰੋ ਕਰ ਚੁੱਕੀ ਆ ਜੋ ਵੀ ਸਾਡੇ ਸਾਡੀਆਂ ਰੂਤਾਂ ਨੇ ਮੰਗਾਨੇ ਸੀ ਸੀਐਮ ਸਾਹਿਬ ਕੋਲ ਰੱਖਿਆ ਹੁੰਦੀਆਂ ਕਿ ਸਾਡੇ ਇੱਥੇ ਪੰਜਾਬੀ ਇੰਡਸਟਰੀ ਬਣਨੀ ਚਾਹੀਦੀ ਹੈ ਹੈਨਾ ਇੰਡਸਟਰੀ ਬਣਨੀ ਚਾਹੀਦੀ ਹੈ ਤੇ ਬਹੁਤ ਹੋਰ ਇਦਾਂ ਦੇ ਬੰਦੇ ਜੇ ਐਸੋਸੀਏਸ਼ਨ ਤੇ ਇਦਾਂ ਦੇ ਬੰਦੇ ਚਾਹੀਦੀਆਂ ਜਿਹੜੀਆਂ ਜੋ ਵੀ ਕਲਾਕਾਰਾਂ ਨੂੰ ਮੁਕਾਬਟਾ ਹੁੰਦੀ ਮੁਸੀਬਤਾਂ ਹੁੰਦੀਆਂ ਉਹ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਸੋ ਇਸੇ ਮੀਟਿੰਗ ਸਾਡੇ ਨਾਲ ਤਾਂ ਕੀਤਾ ਕਿ ਉਹ ਸਭ ਨੂੰ ਬਕਾਇਦਾ ਦੇਣਗੇ ਸਟੂਡੀਓ ਬਣਾਉਣ ਲਈ ਇੱਕ ਪੰਜਾਬੀ ਫਿਲਮ ਸਿਟੀ ਬਣਾਉਣ ਦੇ ਲਈ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਆਪਣੀਆਂ ਪ੍ਰੋਬਲਮ ਉਹਨਾਂ ਦਾ ਸ਼ੇਅਰ ਕੀਤੀ ਉਹ ਸੱਚ ਸੱਚੀ ਭਗਵੰਤ ਲਾਈਕ ਉਹ ਸੀਐਮ ਹੈ ਪਰ ਇੱਕ ਉਹ ਸੀਐਮ ਤੋਂ ਲੈ ਕੇ ਉਹ ਆਰਟਿਸਟ ਵੀ ਰਿਹਾ ਉਹਨੂੰ ਪਤਾ ਹੈ ਆਰਟਿਸਟ ਨਹੀਂ ਆ ਕਿ ਮਜਬੂਰ ਯਾਨੀ ਪ੍ਰੋਬਲਮਸ ਦੇ ਉਹ ਇੱਕ ਸਟੂਡੈਂਟ ਵੀ ਹੈ ਹਨ ਉਹ ਬਲੇਪਾਂ ਤੇ ਨਾਲ ਸਾਰੀਆਂ ਗੱਲਾਂ ਨੂੰ ਜਾਣਦਾ ਸੋ ਮੈਨੂੰ ਲੱਗਦਾ ਕਿ ਉਹ ਇੱਕ ਬਹੁਤ ਹੀ ਪਿਆਰਾ ਇਨਸਾਨ ਹੈ ਤੋਂ ਬਹੁਤ ਛੇਤੀ ਸੱਚੀ ਮੈਂ ਦਵੇ ਨਾਲ ਕਹਿੰਦੀ ਹਾਂ ਤਾਂ ਕਿਉਂਕਿ ਅਸੀਂ ਬਹੁਤ ਇੱਥੇ ਕੰਮ ਕੀਤਾ ਉਹ ਇੱਕ ਇੱਕ ਮੁਸੀਬਤ ਨੂੰ ਛੋਟ-ਛੋਟ ਕੇ ਪੰਜਾਬ ਤੋਂ ਬਾਹਰ ਕਰਦਾ ਹੈ ਬੜਾ ਮਾਰਾ